सोडी सुल्तान दानिशि गुरु नानक साहिबी शमी ज्योत तन श्री गुरु हरगोविंद साहिब महाराज पांच प्याले पांच पीर षठम पीर बैठा गुरु भारी अर्धनकायम पलट कर मूरत हरगोविंद सवारी जल्ली पीड़ी सोडियां रूप दिखावण बारोवारी दल भंजन गुरु सूरमा बड जोधा बहोत परोपकारी छह साल संगत छेमे बादशाह जी ने चार बड़े जंग कीते हन चंदू दा पुत्र करमचंद और आनंददास खेरड़ दा, दा पुत्र ਅਰਤਨ ਚੰਦ 5000 ਫੌਜ ਨਾਲ ਲੈ ਕੇ ਦਲੰਦਰ ਦੇ ਸੋਬੇ ਨੂੰ ਨਾਲ ਲੈ ਕੇ ਬਿਆਸਾ ਦਰਿਆ ਦੇ ਕੰਢੇ ਤੇ ਸ੍ਰੀ ਹਰਗੋਬਿੰਦਪੁਰੇ ਆ गुरु ਗੁਰੂ जी ਜੀ ਦੇ ਨਾਲ ਉਹਨੇ ਜੰਗ ਕੀਤਾ ਤੇ ਸਾਥ ਸੰਗਤ ਗੁਰੂ ਸਾਹਿਬ ਜੀ ਦੇ ਵੱਲ ਗੁਰੂ ਸਾਹਿਬ ਜੀ ਦੇ ਕਮਾ ਸਾਨ ਦੀ ਜੰਗ ਹੋਈ ਗगन ਦਮਾਮਾ ਬਾਜਿਓ ਹਮ ਪਰਿਓ ਨੀ ਸਾਣੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਝਣ ਕੋ ਦਾਓ ਸੋਰਾ ਸੋ ਪੈ ਜਾਣੀਐ ਜੋ ਲਰਹ ਦਿਨ ਕਹਿਏ ਤੇ ਬੁਰਜਾ ਪੁਰਜਾ ਕੱਟ ਮਰੇ ਕਭੂ ਨਾ ਛੜੇ ਖੇਤ ਦੇ ਸ਼ਿਵਾਂ ਬਰ ਮੋਏ ਹੈ ਸੁਭ ਦੋ ਲੜਾ ਦਿਨ ਕੇ ਹੈ ਸੋਈ ਚਾਉ ਸੋਈ ਦੋ ਸੋਈ लड़ा जिन तो सुरसोई सुरसोई जो लड़ा दे रे हर चित में जुद विचार है देहानुतन ਬਾਬੂ ਸਾਦਰ ਪਰਾ ਸਿਰਾਂ ਸੋਈ ਯਾ ਸੋਈ ਬਾਦੀਨ ਕੋ ਹੈ ਤਰਾ ਸੋਈ ਤਰਾ ਸੋਈ ਸਾ ਮੇਰੋ ਮੁਖ ਅੰਗ ਕਾਲਿਸੋ ਤੁਸ ਜੀ ਸادسਾ ਦੀ ਸੰਗ ਕਾਲਿਸੋ ਤੁਸ ਜੀ ਚੜਾ ਰੰਗੋ ਕਾਲਿਸੋ ਤੁਸ ਜੀ ਜੰਗ ਸਿਰ ਸੋਈ ਸਿਰ ਸੋਈ ਬੜਾ ਦੀਨ ਰਾਸ ਸੋਈ ਰਾਜਨ ਕੋ ਰਾਸ ਸੋਈ ਸੁਲਾਈ ਸੋਈ ਰਾਏ ਕਹਾਜੋ ਰਾਏ ਕਹਾਜੋ ਰਾਏ ਜਦੋਂ ਜੇ ਕਮਲ ਸਾਹ ਦਾ ਜਦੋ ਯਾਰ ਜਿਹਦੇ ਵਿੱਚ ਤੁਰਕਾਂ ਦੀ ਸੈਨਾ ਨੂੰ ਹਾਰ ਹੋਈ ਤੇ ਤਨਸ਼ੀਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਰਕਾਨੋ タルਤੀ ਦੇ ਵਿੱਚ ਦਵਾ ਕੇ ਉਪਰ ਥੜਾ ਬਣਾਇਆ ਥੜੇ ਤੇ ਆਪ ਗੁਰੂ ਸਾਹਿਬ ਜੀ ਬਿਰਾਜਮਨ ਹੋਏ ਸਰਵਾ ਸੰਗਤ ਬੈਠੀਆਂ ਹਨ ਦੀਵਾਨ ਲਗਾ ਹੋਇਆ ਹੈ ਗੁਰੂ ਸਾਹਿਬ ਜੀ ਨੇ ਸਰਵਾ ਸੰਗਤ ਨੂੰ ਸੰਬੋਧਨ ਕਰਕੇ ਆਖਿਆ ਕਿ ਹੈ ਕੋਈ ਗੁਰਮਤ ਪਿਆਰਾ ਜਿਹੜਾ ਸਾਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਕਰਕੇ ਸੁਣਾਵੇ ਉਸ ਸਮਾਗਮ ਸਰਬਾ ਸੰਗਤ ਦੇ ਵਿੱਚੋਂ ਹੈਫਜਾ ਵਾਦੇ ਰਹਿਣ ਵਾਲਾ ਭਾਈ एक ਨਾਮ ਦਾ ਇੱਕ ਸੇਖ ਉੱਠ ਕੇ ਖੜਾ ਹੋਇਆ ਦੋਨੋਂ ਹੱਥ ਜੋੜੇ ਗੁਰੂਦੇਵ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਬੇਨਤੀ ਕੀਤੀ ਗੁਰੂਦੇਵ ਦਾਸ ਹਾਜ਼ਰ ਹੈ ਦਾਸ ਨੂੰ ਆਗਿਆ ਬਖਸ਼ਿ ਕਰੋ ਆਪਦੀ ਕਿਰਪਾ ਦਾ ਸਦਕਾ ਮੈਂ ਸ਼ੁੱਧ ਪਾਠ ਕਰ ਸਕਦਾ ਇਹ ਸਾਧ ਸੰਗਤ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਜੇਕਰ ਸ਼ੁੱਧ ਪਾਠ ਕਰਕੇ ਸੁਣਾਵੇਂਗਾ ਲਗਾ ਮਾਤਰਾ ਤਾਂ ਵੀ ਸ਼ੁੱਧ ਪੜੇਗਾ ਜਿਹੜਾ ਵੀ ਸ਼ੁੱਧ ਹੋਵੇਗਾ ਜੋ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੋਂ ਮੰਗੇਗਾ ਉਹ ਮਿਲ ਜਾਵੇਗਾ ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੋ ਜੋ ਮੰਗੈ ਠਾਕੁਰੇ ਆਪਣੇ ਦੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਪੀਤਾ ਕਿਰਪਾਲ ਆਗਿਆ ਇਹ ਦਿਨੀ ਬਾਰਕ ਮੁਖ ਮੰਗੈ ਸੋ ਦੇਣਾ ਨਾਨਕ ਬਾਰਕ ਦਰਸ ਬਰ ਚਾਹੇ ਮੋਹਿਰ ਵਸੈ ਨਿਤ ਚਰਣਾ गुरु साहिब जी ने वचन कीता शुद्ध पाठ करके सुनावेगा जो गुरु नानक साहिब जी ਦੇ ਘਰ ਤੋਂ ਮੰਗੇਗਾ ਉਹ ਮਿਲ ਜਾਵੇਗਾ ਸਾਹ ਸੰਗਤ शुद्ध पाठ ਕਰਨਾ जो है पहले दा मात्रा तक शुद्ध करना है यानी एक कार सतनाम करता पुरख निरपौर निरवैरा अकाल मूरत अजूनी सैभं गुरु जप आद सत जुगाद सत है भी सच नानक होसी भी सच यानी शुद्ध पाठ करना है दूसरा ਇਕ ਇੱਕ ਅੱਖਰ ਨੂੰ ਮਨ ਦੇ ਅੰਦਰ ਤੋਲਣਾ ਹੈ ਮਨ ਦੇ ਅੰਦਰ ਉਸ ਅੱਖਰ ਦੀ ਵਿਚਾਰ ਕਰਨੀ ਹੈ ਜਿਸ ਤਰ੍ਹਾਂ ਇਕ ਓੰਕਾਰ ਦਾ ਉਚਾਰਨ ਕਰੀਏ ਤਾਂ ਇਕ ਓੰਕਾਰ ਦੀ ਵਿਚਾਰ ਕਰਨੀ ਹੈ ਕਿ ਇਕ ਓੰਕਾਰ ਅੱਖਰ ਜੋ ਹੈ ਇਹ ਪਾਰਬ੍ਰਹਮ ਪਰਮੇਸ਼ਰ ਦਾ ਸਰੂਪ ਹੈ ਇਹ ਦੇ ਵਿੱਚ ਨਿਰੰਕਾਰ ਹਰੀ ਆ ਵਸ ਰਹੇ ਹਨ ਜਾਂ ਗੁਰੂ ਜਾਨੀ ਇੱਕ ਇੱਕ ਅੱਖਰ ਨੂੰ ਗੁਰੂ ਦਾ ਸਰੂਪ ਕਰਕੇ ਵੇਖਣਾ ਹੈ ਪਰਮਾਤਮਾ ਦਾ ਆਰੂਪ ਕਰਕੇ ਵੇਖਣਾ ਹੈ ਤੇ ਸਾਧ ਸੰਗਤ ਇਸ ਤੋਂ ਅੱਗੇ ਫਿਰ ਉਸ ਅੱਖਰ ਨੂੰ ਆਪਣੇ ਹਿਰਦੇ ਵਿੱਚ ਬਸਾਉਣਾ ਹੈ ਜਿਸ ਵੇਲੇ ਉਹ 11 ਸਿੱਡੀਆਂ ਦੇ ਨੌਂ ਨੇ ਦੀਆਂ ਪਿਛੇ ਲਗੀਆਂ ਕਰਨਗੀਆਂ ਜੇਕਰ ਦਰੇ ਹਿਰਦੇ ਵਿੱਚ ਇੱਕ ਨਾਮ ਤੇ ਗੁਰਬਾਣੀ ਦਾ ਪ੍ਰਕਾਸ਼ ਹੋ ਗਿਆ ਪਰ ਗੁਰੂ ਸਾਹਿਬ ਸਾਹ ਸੰਗਤ ਜੇਕਰ ਨਾਮ ਹਿਰਦੇ ਵਿੱਚ ਬਸ ਜਾਵੇ ਗੁਰਬਾਣੀ ਹਿਰਦੇ ਵਿੱਚ ਬਸ ਜਾਵੇ ਫਿਰ 18 ਸਿੱਧਾਂ ਮਿਲਦੀਆਂ ਹਨ 9 ਨਿੱਧਾਂ ਆਪਣੇ ਆਪ ਆਉਂਦੀਆਂ ਹਨ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਵਾਏ ਸਦਾ ਸਦਾ ਵੜਿਆਈਆਂ ਦੇਹ ਨਾ ਪਛੋਤਾਏ ਬ੍ਰਹਮ ਬਿੰਦੈੰਦਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲੈ ਬਲਾਏ ਨਵ ਨਿਧੀ 18 ਸਿੱਧਿ ਵਿਸ਼ੇ ਲਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਏ ਜੋ ਹਮੇਸ਼ਾ ਹਰੀ ਨੂੰ ਆਪਣੇ ਹਿਰਦੇ ਵਿੱਚ ਵਸਾ ਉਹਨੂੰ ਕਿਸੇ ਪ੍ਰਕਾਰ ਦਾ ਕਾਟਾ ਨਹੀਂ ਹੁੰਦਾ ਸੰਕੋਸ਼ ਉਹਦੀ ਮੁਠੀਏ ਦੇ ਵਿੱਚ ਆ ਜਾਂਦਾ ਹੈ ਹਿਰਦੇ ਵਿੱਚ ਆ ਜਾਂਦਾ ਹੈ ਸਾਧ ਨਾਮ ਦਾ ਪ੍ਰਕਾਸ਼ ਹੋ ਜਾਵੇ ਇਸ ਲਈ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ ਜਵਾਨ ਤੋਂ ਸਾਰੇ ਅਸੀਂ ਬਾਠ ਕਰਦੇ ਹਾਂ ਮੁਖੋਂ ਹਰ ਹਰ ਸਭ ਕੋ ਕਹੇ ਬਿਰਲੇ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੁਖ ਮੁਖਤ ਤੇ ਨਿਭਾਇਆ ਮੁਕਤੀ ਉਹਨਾਂ ਨੇ ਵਾਈ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ ਹੈ ਜਿਨ੍ਹਾਂ ਨੇ ਸਿਰਫ ਜਵਾਨ ਤੋਂ ਹੀ ਜਪਿਆ ਉਹਨਾਂ ਨੂੰ ਫਲ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ ਜੇਕਰ ਫਲ ਦੀ ਪ੍ਰਾਪਤੀ ਹੋਵੇ ਵੀ ਤਾਂ ਬਹੁਤ ਘੱਟ ਪ੍ਰਾਪਤੀ ਹੋਇਆ ਕਰਦੀ ਹੈ ਇਸ ਲਈ ਸਾਦ ਸੰਗਤ ਸ਼ੁੱਧ ਪਾਠ ਉਹ ਹੁੰਦਾ ਹੈ ਜਿਸ ਇੱਕ ਮਨ ਇਕਜਿਤ ਹੋ ਜਾਵੇ ਨਹੀਂ ਕੋਈ ਵੀ ਦੁਨਿਆਵੀ ਕਾਇਸ਼ ਨਾ ਰਵੇ ਕੋਈ ਮਨ ਦੇ ਅੰਦਰ ਗਾਰ ਨਾ ਰਵੇ ਕੋਈ ਸੰਕਲਪ ਹਿਰਦੇ ਵਿੱਚ ਨਾ ਰਵੇ ਸਿਰਫ ਸ਼ਬਦ ਦਾ ਰੂਪ ਹੋ ਜਾਵੇ ਇਹ ਸਾਦ ਸੰਗਤ ਇਹਨੂੰ ਸ਼ੁੱਧ ਪਾਠ ਔਰੇ ਕੋਈ ਅਵਸਥਾ ਨਹੀਂ ਹੈ ਸ਼ੁੱਧ ਪਾਠ ਦੀ ਜਾਨੀ ਜੇਕਰ ਬੰਦਾ ਕੋਈ ਬਕਾਰਾਂ ਦੇ ਸਹਿਤ ਹੀ ਪਾਠ ਕਰਦਾ ਹਿਰਦਾ ਮੈਲਾ ਹੈ ਫਿਰ ਪਾਠ ਕਰਦਾ ਹੈ ਤੇ ਜਾਣ ਲਓ ਕਿ ਅਜੇ ਤੱਕ ਉਹਨਾਂ ਪੂਰਨ ਫਲ ਦੀ ਪ੍ਰਾਪਤੀ ਨਹੀਂ ਹੋਈ ਇਸ ਲਈ ਸਾਧ ਸੰਗਤ ਸ਼ੁੱਧ ਹਿਰਦੇ ਦੇ ਨਾਲ ਗੁਰਬਾਣੀ ਦਾ ਜਪ ਕਰੀਏ ਤਾਂ ਪੂਰਨ ਫਲ ਦੀ ਪ੍ਰਾਪਤੀ ਹੋਇਆ